ਨਾਲੇ ਲੋਕ ਜ਼ਿੰਦਗੀ ਚਾਹੁੰਦੇ ਜਾਂਦੇ ਰਹਿੰਦੇ ਨੇ ਬਾਪੂ ਮੇਰਾ ਸਰਦਾਂ ਫਿਰ ਕੀ ਹੋ ਗਿਆ ਚਲੀ ਗਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਾਪੂ ਜਿੰਦੇ ਮੇਰੀ